adda peer fakir adda randi shaqabi na mera ghar aa meri jedi marzi khuda di minnu apne anel putta rabb ne banake iss duniya ch supya koi kabe duniya ch qadar nahi kardi koi kabe duniya fushia mere yaar di makli kahani har kisi di zubani honde putta ve tufani paruk ni bebahardi tu pata sa mera ya kale haat da narasada galliyan ch tera la de duniya da kheda na le gley takra takra karan mangey rakhe ya kaisi hai pa o miyan ne ਵੇ ਨੀ ਕਾਪ ਮੇਰੀ ਚੁੱਪ ਨੂ ਮੀ ਪਕਸਲੇ ਆ ਸਿਕਦੇ ਸਿਕਦੇ ਜ਼ਿੰਦਗੀ ਦੀ ਬਾਜੀ ਗਿਰਾਸ਼ਾ ਤੇ ਸ਼ਾਦੇ ਪਸੇ ਦੇ ਤੁਜਾਹੀ ਬਾਏ ਬਾਏ ਮੈਂ ਜ਼ਿੰਦਗ ਮੈਂ ਬਟੋਰਦੇ ਕੁਸਦਾਰੀ ਆਇਆ ਮੈਂ ਨਾ ਦੁਨੀਆ ਬਣਨ ਆਈ ਮੈਨੂੰ ਦੁਨੀਆ ਦੁਹਾਰ